दस्त ختمے करे ہوئے نے سمیاں دے کوڑے کاغذ تے میرا اقرار نامہ بھی درج ہے پر کسے پیو دے پوت نال نہیں میرا اقرار اس پرمatma نال ہے جس نوں سارے پرمatma کہنے ہیں سو عام تے خاصوں اج اعلاناں کہ شبدیپ سنگھ سدھو یعنی کہ سدھو موسی والا نہ کسے ਬਰਛਾ ਦੁੱਫਲਾ ਸਾਨ ਵੀ ਹੈ ਸਦੂ وجود ਦਾ ਸਦਾ ਇੱਕ ਰਚ ਰਿਹਾ ਕਾਲ ਦੀ ਕਲਮ ਵਰਤਮਾਨ ਦੀ ਸਿਆਹੀ ਤੇ ਆਉਂਦੇ ਭਵਿੱਖ ਦੀ ਮੇਰੇ ادب ਦੀ ਚੜਦੀ ਕਲਾ ਮੇਰੇ ਉਸ ਪਰਮਾਤਮਾ ਦੀ ਨਜ਼ਰ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਹੈ ਜੇ ਮੇਰੇ ਕੋਲ ਸੇ ਵਾਲੀ ਗੁਣਗੀਤਾ ਹੈ sat do mooseya sitde mathe hun ta ni hor sohneye tanno mai thosare de allo har sharma ayo mai thosare de allo sohneye ayo mai thosare de allo outro ka fucking hai di hai life time pension mangda nahi mari janani vaap ਸਕਲੈ ਮੈਥੋਂ ਅਟਾਈ ਚਿਰ ਨਾ ਮਾਰ ਕੇ ਵਿੱਚ ਆਉਣਾ ਚਾਉਂਦੇ ਫੱਡੇ ਰਹੇ ਬਲਦੇ ਨਹੀਂ ਹਾਰਦੀ ਐ ਬੋਲਦੀ ਕੀ ਚਲਦਾ ਪਿਛਲੇ ਕੋਈ ਕਰਮ ਦਾ ਤਰੀ ਲੱਗਦਾ ਜਾਂ ਫੇ ਮੇਲ ਬਾਗਿਆ ਖਵਾਜਾਂ ਨੂੰ ਲੈ ਆਉ ਚੁੱਪੀ ਚਾਹ ਕਰ ਮੇਰੇ ਕੋਲ ਤਰਾ ਜਾਣਦਾ ਐ ਕੌਣ ਕਾਸ ਤੂੰ ਸਾਡੀ ਅੱਖੀ ਖੁੱਈ ਇੱਕਔਰ ਤੇ ਬੋਲਦੇ ਨੇ ਐਵੇਂ ਤੇ ਪਰ ਇੱਕ ਗੱਲ ਰੱਖੀ ਮੇਰੀ ਆਹ ਪੁੱਤ ਆਇਆ ਤੇ ਤੁਸੀਂ ਬਤਤਾ ਤੇ ਕਹਿੰਦੀ ਸਵਾਦ ਲੈਂਦੀ ਐ ਨੌਏ ਕਿਹੜੇ ਰਸਤੇ ਤੇ ਤੂੰ ਤੁਰਿਆ ਬਦਨਾਮੀ ਇਹ ਪੱਤੇ ਹੈ ਗੱਡੀਆਂ ਕਸਟਮ ਪਲੇਟਾਂ ਬੁਹਰਾਣੇ ਛੱਡੀਆਂ ਚੌੜੇ ਚੌੜੇ ਰੇ ਮੱਧਾਰਤੀ ਨੂੰ ਰਾਪਦੇ ਦੇਖਦੇ ਆ ਲੋਕ ਚੱਕ ਚੱਕ ਐਡੀਆਂ ਮੀਹੋਂ ਬੋਤ ਬੋਲਦੇ ਆ ਕੱਟ ਇਸ ਜੱਜ ਇਕ ਲੱਟੀ ਜੰਨੀ ਆਦੀ ਪਿੱਛੇ ਹੱਥ ਇਸ ਜੱਜ ਤੇ ਲਾਇਤ ਤੇ ਮਾਰਦੇ ਆ ਸਾਤੇ ਬੜੀ ਦੰਦੇ ਜਣਾ ਵਿੱਚੋਂ ਪੱਤ ਇਸ ਜੱਜ ਇਕ ਵਾਰੀ ਹੋ ਗਿਆ ਜਿਹੜੇ ਕਰੰਦੇ ਜਰੇ ਆ ਇਸ ਜੱਜ ਮੀਹੋਂ ਬੋਤ ਬੋਲਦੇ ਆ ਕੱਟ ਇਸ ਜੱਜ ਬੋਲ ਦਿਆ ਕੱਟ ਸੱਚ ਜੱਟ ਜਿਲਾਇ ਤੇ ਮਾ ਤੇ ਆ ਸਕੇ ਬੇਰੀ ਕੰਦੇ ਜੜਾਂ ਜੋ ਪੱਤ ਸੱਚ ਜੱਟ ਜ਼ਿੰਦਗੀ ਚ ਤਰੱਕੀ ਤਾਂ ਸਾਰੇ ਕਰਦੇ ਪਰ ਮੈਂ ਕੁਝ ਬਖਰੇ ਸਾਹਿਬ ਨਾਲ ਕੀਤੇ ਉਹ ਪਿੱਛੇ ਪਿੱਛੇ ਦੁਰਦੀ ਆ ਆਉਂਦਾ ਐ ਸਤਾਰਾਂ ਵਿੱਚ ਕਰਕੇ ਗਣ ਤੇ ਨਹੀਂ ਚੱਲਦੇ ਲੰਦੂ ਲਉਂਦੇ ਮੇਰੇ ਤੇ ਭੱਲੇ ਮੱਜ ਕੱਲ ਹਉ ਤਾਉਂਦਵਾ ਕੋ ਅੱਖ ਤੇਰੀ ਗੱਲ ਕਰਦੀ ਤੂੰ ਕਰਦੀ ਇਸ਼ਾਰਿਆਂ ਨਾਲ ਧੀ ਸੋਣੀਏ ਮੇਰੀ ਗੁੰਡਾ ਡਾਜੀ ਆ ਪੀਰ ਅੱਜ ਕੱਲ ਕਿੜਾਈ ਲਿਓ ਮੇਰਾ ਮੰਗਦੇ ਛੱਟਾਂ ਦੇ ਕੇ ਛੋਟੀ ਵੀ ਸਮੈਲ ਅੱਜ ਕੱਲ ਕੁੜੀ ਦੇ ਨਾਲ ਪਨੀ ਪਾਦ ਕਰੇਨੀਆ ਜਦ ਤੂੰ ਸ਼ਿਕਾਰੀ ਤੋਂ ਗੁਸਾਰ ਕਰੇਨੀਆ ਕਿੱਥੇ ਉੱਤੇ ਦੁਨੀਆਏ ਨਾਲ ਕਾਹਦੀ ਹੁੱਕ ਲਾ ਕੋ ਦਿੰਦੇ ਮੇਰੇ ਯਾ ਬੋਏ ਜਦੋਂ ਹੱਥਾਂ ਤੇ ਕੱਟ ਦੀ ਵਾਲੀ ਟੁੱਟ ਗਈ ਜੰਪੜੂ ਦੇ ਨਾਲ ਅਸੰਤਾਈ ਦੁਰਗੀ ਸੱਚੀ ਥੀ ਬੱਕਰ ਰੋੜ ਤੇ ਕਦੇ ਨਾਮ ਠਾਣੇ ਹੁੰਦਾ ਕਦੇ ਬਿੱਲ ਭੋਰ ਇਹ ਬੜੀ ਵੱਡੀ ਖਬਰ ਪੰਜਾਬੀ ਗਾਇਕ ਸਦੂ ਮੁਸੇਵੜਾ ਦੇਖਲਾਫ ਆਰਮਜ਼ ਐਕਟ ਦੀ ਧਾਰਾ ਲਗਾਈ ਗਈ ਹੈ ਕਟੋਕਟ ਸਜ਼ਾ 5 ਸਾਲ ਵੱਟ ਤੇ ਕਟੋਕਟ ਸਜ਼ਾ 5 ਸਾਲ so holy you know my thoughts are there hello i'm saying to god in the mix ddj hoshermar now so we hope you all like the track hit the subscribe button and the bell icon to get all the latest updates whenever dj hosher releases new music and yes you can also follow him on instagram twitter and facebook just type DTR Sharma and you will find him there you know you want to do it thank you and see you next time